ਮੈਨੂੰ ਯਾਦ ਕਰੇ ਹਾਂ ਉਹ ਗਦੀ ਮੈਨੂੰ ਯਾਦ ਕਰੇ ਆ ਸੋ ਯੁਮੀਦਾਂ ਦਾ ਵਲੀ ਮੈਂ ਤਾਂ ਹਾਂ ਮੁਵਫਾਦਾ ਸਵਾਲੀ ਮੇਰੀਆਂ ਸੋ ਯੁਮੀਦਾਂ ਦਾ ਵਲੀ ਮੈਂ ਤਾਂ ਹਾਂ ਮੁਵਫਾਦਾ ਸਵਾਲੀ ਕੁਝ ਮੇਰੀ ਮਦਦ ਕਰੇ ਹਾਂ ਕੁਝ ਮੇਰੀ ਮਦਦ ਕਰੇ ਹਾਂ ਯਾਦ ਕਰੇ ਹਾਂ ظالم تے ظلمادہ یا دی مجرم ہاں میری سزا دی ظالم تے ظلمادہ یا دی مجرم ہاں میری سزا دی ہن ਕਰੇ ਹਾ ਉਹ ਕਦੀ ਮੈਨੂੰ ਯਾਦ ਕਰੇ ਸਨ ਵਰਾਂ ਦੀਆਂ ਮਨ ਲਈਆਂ ਨੇ ਨਾ ਇੰਜ ਬਰਬਾਦ ਕਰੇ ਹਾਂ ਨਾ ਇੰਜ ਬਰਬਾਦ ਕਰੇ ਹਾਂ ਕਦੀ ਮੈਨੂੰ ਯਾਦ ਕਰੇ ਹਾਂ ਉਹ ਕਦੀ गीखलिए सबर्नु हुण तोड़े अपने कमरनु हाल गीखलिए सबर्नु हुण तोड़े अपने कमरनु इन्ना दुखा तू आजाद करें हा दुखा तू आजाद करे ਯਾਦ ਕਰੇ ਹਾ ਉਹ ਕਦੀ ਮੈਨੂੰ ਯਾਦ ਕਰੇ ਹਾ ਮੇਰੇ ਪਿਆਰ ਨੂੰ ਆਬਾਦ ਕਰੇ ਹਾ ਕਦੀ ਮੈਨੂੰ ਯਾਦ ਕਰੇ ਹਾ ਮੇਰੇ ਪਿਆਰ ਨੂੰ ਆਬਾਦ ਕਰੇ ਹਾ ਕਦੀ ਮੈਨੂੰ ਯਾਦ ਕਰੇ